ਯਾਦ ਰੀਤਾਂ ਤੋਂ खीर ठग लई ਲਈ ਵਾਰਸ ਤੋਂ ਬਾਗ हीर ठग लई ਲਈ ਨੀਕਾ ਨੂੰ ਲੁੱਟਦੀਆਂ नंग मेरे ਵਰਗਾ ਧੁੱਪਾਂ ਵਿੱਚ ਖੜਿਆ ਨਾ ਕਰਨੀ